ਕੁਆਕ ਮਾਮਾ ਤੇਰੇ ਤੋਂ ਆ ਉਮੀਦ ਨੀ ਸੀ ਤੂੰ ਸਾਡੇ ਵਿੱਚ ਚੱਡਿਆਂ ਚ ਕਮੇਟੀ ਚ ਡਿਊਟੀ ਕਰਦਾ ਹੈ ਹੱਟ ਕੇ ਅਸੀਂ ਬਾਦਲ ਕੰਨੇ ਖੜੇ ਸੀ ਕੀ ਕਦਰ ਕੀਤੀ ਮੁੱਖ ਮੰਤਰੀ ਬਾਨਾ ਸੀ ਤੇ ਹੁਣ ਹੁਣ ਤੋਂ ਰਾਘਵ ਚੱਡੇ ਨੂੰ ਚੇਅਰਮੈਨ ਬਣਾ ਫੈਸਲਾ ਕੀਤਾ ਬਹੁਤ ਵੱਧ ਹੋ ਗਿਆ ਵੀ ਚਵਾੜੇ ਦੀ ਆੜ ਦੇ ਵਿੱਚ ਲਿਆ ਕੇ ਉੱਤੇ ਮਾਤਾ ਯਾਰ ਜਿੰਨੀ ਆ ਤਾਂ ਤੇਰਾ ਰਾਜ ਤੇ ਤੂੰ ਰਾਜ ਨਹੀਂ ਤੇ ਜਨਾ ਤੂੰ ਆਪ ਘਹਿਰੇ ਤੋਂ ਫੈਸਲੇ ਲੈ ਕਰਾਉਣਾ ਯਾਰ ਅਨਾਲ ਸੀ ਵੀ ਤੂੰ ਦਿੱਲੀ ਵਾਲਿਆਂ ਦੇ ਫੇਰ ਤੂੰ ਮਾਰੇ ਨਾਲ ਝੂਠ ਆਈ ਜਾਂਦਾ ਤੂੰ ਆਪਦੀ ਸਾਰੀ ਸਰਕਾਰ ਦੀ ਤੇ ਲੋਕਾਂ ਦੇ ਆ ਗਿਆ ਬਦਲਾ ਹਾਰ ਤੋਂ ਵੀ ਨਹੀਂ ਪਤਾ ਲੱਗਿਆ ਹਜੇ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਤੇਰਾ ਦਿੱਲੀ ਵਾਲਿਆਂ ਦੇ ਮਗਰੇ ਹੋਊਗਾ ਪਾਰਟੀ ਦਾ ਨਾਮ ਆਪਦੇ ਲੋਕਾਂ ਨੇ ਕੁੱਟ-ਕੁੱਟ ਜਾਗਰੂਕ ਵੀ ਲੋਕਾਂ ਨੇ ਵੀ ਸੋਨੂੰ ਪੈਣੇ ਜੇ ਚੰਗੇ ਕੰਮ ਮੋਟਰ ਤੋਂ ਪਹਿਲਾਂ ਆਪਦੀਆਂ ਸੁਪਨੇ ਹੁੰਦੇ ਸੀ ਕਿਵੇਂ ਹੋਊਗਾ ਸਰਕਾਰ ਚੱਲੂਗੀ ਚੱਲੇ ਮੈਂਬਰ ਸੀ 7 ਮੈਂਬਰ ਲਏ ਤੇਰੀ ਮਰਜ਼ੀ ਨਾਲ ਕੋਈ ਮੈਂਬਰ ਨਹੀਂ ਲੱਗੇ ਨੂੰ ਲਾਤਾ ਚੇਅਰਮੈਨ ਕੋਈ ਗੱਲ ਹੀ ਆਸੀ ਲੋਕਾਂ ਨੂੰ ਕਿਵੇਂ ਜਵਾਬ ਦੇਗੇ ਲਾ ਲੈ चलो ਅਸੀਂ ਉਹ ਅਮਨ ਉਹ ਤਾਂ ਕੋਚਰ ਠਹਿਰ ਠੀਕ ਹੈ ਜਿਹੜੇ ਸਮਾਜਿਕ ਕੰਮ ਆ ਨਾ ਬਾਲ ਲੱਗ ਜਾਂਦਾ ਸਰਕਾਰ ਕੋਈ ਖਾਤੇ ਛੋਟੇ ਖਾਲੀ ਟਾਈਮ ਲੱਗਦਾ ਪਰ ਆ ਜਿਹੜੀਆਂ ਕਿਤੇ ਖੜਦਾ ਕੇਜਰੀਵਾਲ ਇਹ ਕੰਮ ਤੇਥੋਂ ਇਹਨਾਂ ਨੇ ਦਿੰਨਾ ਇਹਨਾਂ ਨੂੰ ਦੂਰ ਕਰਦੀ ਸਰਕਾਰ ਬਣਾ ਪੰਜਾਬ ਵਾਲਾ ਕੱਲਾ ਐ ਹਉ ਨਹੀਂ ਚਲਣਾ ਜਿਹੜੇ ਪੰਜਾਬੀ ਚਾਹੁੰਦੇਗੇ ਪੰਜਾਬ ਵਾਲੇ ਨੂੰ ਜੀ ਦਿੱਲੀ ਨੂੰ ਕੋੜਾ ਸੈਂਟਰ ਨੇ ਸਟੇਟ ਆਇਕ ਉਸ ਵੇਲੇ ਨਹੀਂ ਕੰਮ ਉਹਨੋਂ ਵੀ ਮੈਨੂੰ ਲੱਗਦਾ ਵੀ ਕੱਲ ਮੈਨੂੰ ਐਂ ਲੱਗਦਾ ਮੈਂ ਸ੍ਰੀ ਭਾਨ ਨੂੰ ਖਰਦਾ ਨਾ ਉਹ ਇੱਕ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਤੁਹਾਡਾ ਦੇ ਪਿੱਛੇ ਲੱਗ ਦੇ ਬਾਅਦ ਚ ਆਪਣੇ ਲੱਗੇ ਸੀ ਅਸੀਂ ਛੋਡੇ ਮਗਰ ਆ ਨੇੜੇ ਦੇ ਨੇ ਤੇ ਹਲਾਕਿਆ ਅਗਲਾ ਸਾਨੂੰ ਪੁੱਛੂਗਾ ਅਗਲਾ ਕੇ ਦੇਖੋ ਆਲੋਚਨਾ ਗਲਤ ਕੰਮ ਕਰਦਾ ਆਲੋਚਨਾ ਕਰੋ ਗਲਤ ਕਰਦਾ ਜੇ ਆਪ ਦਾ ਆਲੋਚਨਾ ਕਰੋ ਇਹ ਮੇਰੀ ਜਿੜੀ ਤੱਕ ਪਹੁੰਚਣੀ ਚਾਹੀਦੀ ਹੈ ਤੁਸੀਂ ਜਿਹੜੇ पहला ਕਦੇ ਵਿੱਚ ਝੂ ਟਰਨ ਕਰ ਜੰਨੇ ਆਂ ਘਰ ਤੋਂ ਨਹੀਂ ਹੋਇਆ ਗੱਲ ਸੁਣ नहीं ਵਾਲਾ ਫੈਸਲਾ ਵੀ ਨਹੀਂ ਝੂ ਟਰਨ ਹੋ